ਕਿੱਧਰ ਜਾਵਾਂ ਇਹ ਦੇਖੋ ਜੀ ਮੋਠਾਂ ਵਾਲੀ ਪਿੰਡ ਦੇ ਮਜੂਤਾ ਸਰਪੰਚ ਨੇ ਜੀ ਆ ਮੋਠਾਂ ਵਾਲੀ ਦੇ ਸਰਪੰਚ ਆ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਏ देखो, सिर्फ ਇਹਨਾਂ ਨੂੰ ਸਰਕਾਰੀ ਜ਼ਮੀਨ ਦੇ ਵਿੱਚੋਂ ਖਾਲੀ ਕਰਨ ਨੂੰ ਕਿਹਾ ਕਿ ਜਿਹੜੇ ਇਹਨਾਂ ਨੇ ਪਸ਼ੂਆਂ ਦੇ ਲਈ ਉੱਥੇ ਕਿੱਲੇ ਵਗੈਰਾ ਬੰਨੇ ਨੇ ਤੋੜੀ ਰੱਖੀ ਐ ਕਿ ਉਹ ਚੱਕ ਲੋ ਖਾਲੀ ਕਰ ਦੋ ਉੱਥੇ ਪਾਰਕ ਬੱਚਿਆਂ ਦੇ ਲਈ ਜਿੰਮ ਬਣਾਈਏ ਤੇ ਸਿਰਫ ਇੰਨਾ ਕਹਿਣ ਦੇ ਵਿੱਚ ਦੇਖੋ ਇਹ ਆਪਣਾ ਡਾਂਗਾ ਲੈ ਕੇ ਆ ਗਏ ਨੇ ਅੰਦਰ ਆਰੇ ਫਿਰ ਪਾ ਕੇ ਨਾ ਓ ਤੁਹਾਨੂੰ ਤਾਂ ਨੇਮਕੀ ਨਾ ਗੱਲ ਕਰੋ ਯਾਰ ਆਏ ਆ ਤੇ ਮੂੰਹ ਦਾ ਸਰਪੰਚ ਸਿਰਫ ਇੰਨਾ ਕਹਿਣ ਤੇ ਤੁਸੀਂ ਗੱਲ ਕਰਦੇ ਆ ਗੱਲ ਪਈ ਉਹ ਮਾਰ ਉਹ ਤੱਕਾ ਬਾਬਾ ਲੋ ਜਿੱਥੇ ਸਿਰਫ ਉਥੇ ਪਛੋੜੇ ਸਪੈਂਸਰੀ ਆ ਉਥੇ ਇਹਨਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਕਿ ਉਥੇ ਚੱਕ ਲੋ ਉਥੇ ਪਿੰਣ ਦੇ ਲਈ ਕੁਛ ਆਪਾਂ ਕਰੀਏ ਆਪਣੇ ਆਪਣੇ ਹੀ ਕਹਦਾ ਗਰੀਬਾਂ ਬੰਦੇ ਚੱਕੂਗਾ ਜਿਹੜੀ ਟੂੜ ਕੋਈ ਆ ਤਾਂ ਉਹੀ ਤਾਂ ਉਹਨਾਂ ਨੂੰ ਕਿਹਾ ਉਹੀ ਤਕੋ ਸਾਰਾ 31 ਤਰੀਕ ਤੋਂ ਪਹਿਲਾਂ ਪਹਿਲਾਂ ਨਹੀਂ ਜਾਣਾ 31 ਤਰੀਕ ਤੋਂ ਪਹਿਲਾਂ ਪਹਿਲਾਂ ਖਾਲੀ ਕਰੋ ਜੀ 15 ਦਿਨ ਪਈਆ ਖਾਲੀ ਕਰੋ ਆਓ ਜੀ ਤੁਹਾਨੂੰ ਇਹੀ ਸਮਝਾਉਣ ਆਇਆ ਇਹੀ ਕਹਿਣ ਆਇਆ ਤੁਹਾਨੂੰ ਕਿਹੜੇ ਤੇ ਜ਼ਮੀਨ ਨਜਾਇਜ਼ ਕਬਜ਼ੇ ਛਡਾਉਣਾ ਕੰਮ ਤੇ ਪਿੰਡ ਵਾਲੇ ਤਾਂ ਖੁਦ ਕਹਿ ਰਹੇ ਆ ਤੁਪੇ ਕਾਹ ਚੁਣਾ ਦੇ ਨਾ ਕੰਮ ਇਹਨਾਂ ਰੋਕ ਲੈ ਕਹਿੰਦੇ ਨਹੀਂ ਯਾਰ ਅਸੀਂ ਤੋੜਦੇ ਨਹੀਂ ਯਾਰ ਅਸੀਂ ਉਹਨਾਂ ਦੇ ਸਾਹਿਬ ਤੋਂ ਯਾਰ ਨਹੀਂ ਤਾਂ ਤੂੰ ਬਣਾ ਰਿਹਾ ਤੂੰ ਆਵਦਾ ਘਰੇ ਮੈਂ ਆਵਦਾ ਯਾਰ ਕਰੇ ਤੈਨੂੰ ਕਿਉਂ ਵੀਡੀਓ ਬੰਦ ਕਰੋ ਵੀਡੀਓ ਚੱਲੂਗੀ ਤੇ ਵੀਡੀਓ ਤਾਂ ਤੁਹਾਡਾ ਕੋਈ ਹੱਦ ਕਰਨ ਇਹਨਾਂ ਦੀ ਇਹ ਮੰਨਰੇਗਾ ਦੇ ਵਿੱਚ ਇਹਨਾਂ ਦੀ ਤੁਹਾਡੇ ਨਾਲ ਮੰਨਰੇਗਾ ਵਾਲੀ ਵੀ ਕਰਵਾਣੀ ਆ ਜਿਹੜੇ ਤੁਸੀਂ ਸਾਹਮਣੇ ਮਾਇਰੀ ਨਿਆਇ ਪੈਂਦੀ ਸੀ ਕਰਵਾਣੀ ਆ ਤੁਹਾਡਾ ਮੰਨਰੇਗਾ ਦਾ ਵੀ ਕਪਲਾ ਜਿਹੜਾ ਤੁਸੀਂ ਕਰ ਰਹੇ ਹੋ 5 ਹਜ਼ਾਰ ਰੁਪਏ ਦਾ ਬਣਾਉਣਾ ਆ ਦੇਖੋ ਜੀ ਇਹ ਤੇਰੇ ਸਿਰਫ ਇਹ ਆਪਣਾ ਆਪਾ ਛੋਟੇ ਸਪੈਂਸਰ ਹੀ ਆ ਇਹ ਸਰਕਾਰੀ ਜਗ੍ਹਾ ਜਿੱਥੇ ਕਹਣਾ ਨੇ ਮੌਜੂਦਾ ਸਰਪੰਚ ਨੇ ਤੂੜੀ ਦੇ ਲਾਏ ਆ ਉੱਥੇ ਪਾਥੀਆਂ के ਕਿੱਲੇ ਬੰਨੇ ਆ ਡੰਗਰਾਂ ਦੇ ਸਿਰਫ ਇਹ ਕਿਹਾ ਹੈਣਾ ਨੂੰ ਕਿ ਆਪਣਾ ਚੱਕ ਹਾਂਜੀ ਗੱਲ ਦਾ ਸੋਚ ਲੇਕਦਾ ਸਾਰਾ ਮੁਸਕਰ ਯਕੀਨ ਸਤਿਗੁਰੂ ਦੀ ਸਾਰਿਆਂ ਨੂੰ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਪੰਨ ਮੋਠਾ ਵਾਲੀ ਤੋਂ ਸਾਡੇ ਐਮਐਲਏ ਸਾਹਿਬ ਮੈਡਮਾ ਇੱਥੇ ਸਰਪੰਚ ਨੂੰ ਜਗਾ ਖਾਲੀ ਕਰਨ ਕਹਿਣ ਆਏ ਸੀ ਤੋਂ ਡਾਂਗਾ ਲੈ ਕੇ ਮੈਡਮ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਖੇ ਮੈਂ ਗਰੀਬ ਬੰਦਾ ਮੈਨੂੰ ਮਾਰ ਦੇਣਗੇ ਮੇਰਾ ਤਾਂ ਧੱਕਾ ਕਰਦੇ ਆ ਉਹ ਸਿਰਫ ਇੰਨਾ ਕਿਹਾ ਵੀ ਆਪਦਾ ਨਿਆਂਇਕ ਕੰਮ ਜਿਹੜਾ ਦਸ ਤੇ ਉਹ ਤੂੰ ਚੱਕ ਦੇ ਇਹ ਜੜੇ ਗੋਹੇ ਵਗੈਰਾ ਰੱਖੇ ਹੋਏ ਨੇ ਕਿੱਲੇ ਬੰਨੇ ਨੇ ਇਹ ਤੋੜੀ ਦਾ ਪਾਰਾ ਇੱਥੇ ਸਿਰਫ ਬੱਚਿਆਂ ਦੇ ਲਈ ਕਿ ਪਾਰਕ ਕੋਈ ਜਿਮ ਜਾਂ ਇਹਨੂੰ ਦੁਬਾਰਾ ਸਟਾਰਟ ਕਰਵਾਈ ਆ ਆਪਾਂ ਨਾਜਾਇਜ਼ ਕਬਜ਼ੇ ਛੱਡੇ ਜਾਣ ਸਿਰਫ ਇੰਨੇ ਦੇ ਵਿੱਚ ਕਿ ਸਾਡੇ ਘਰ ਨੂੰ ਅੱਗ ਲਾਉਣਾ ਆ ਉੱਥੇ ਡਾਂਗਾਂ ਆਪਣਾ ਘੁੰਮਣ ਕੱਲ ਕਾ ਹੁਣਾ ਠੀਕ ਹੈ ਇੱਥੇ ਆਏ ਸੀ ਆਪਣੇ ਤੇ ਇਹ ਦੇਖੋ ਜੀ ਸਾਰੀ ਜਗ੍ਹਾ ਹੈ ਇਹ ਪੰਚਾਇਤੀ ਜਿੱਥੇ ਕਹਣਾ ਨੇ ਆਪਣੇ ਘਰ ਦਾ ਜਦੋਂ ਕਹਣਾ ਨੇ ਵਿੱਚ ਪੰਚਾਇਤੀ ਆਣਾ ਨੂ ਸਿਰਫ ਇੱਥੇ ਬੇਨਤੀ ਕੀਤੀ ਸੀ ਤੇ 31 ਮਈ ਤੋਂ ਪਹਿਲਾਂ ਇਹਨਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ ਜਿਸ ਤੇ ਇਹਨਾਂ ਨੇ ਬਹਾਨਾ ਲੇ ਕੇ ਬਹੁਤ ਹੀ ਬੁਰਾ ਵਿਵਹਾਰ ਆਇਓ ਠੀਕ ਉਹ ਮੈਂ ਡੀਐਸਪੀ ਨੂੰ ਕਰਦਾ ਇਹ ਪਿੰਡ ਮੋਠਾਂਵਾਲੀ ਦੇ ਮੌਜੂਦਾ ਸਰਪੰਚ ਨੇ ਤੇ ਸਾਂਝੀ ਜਗ੍ਹਾ ਦੇ ਨਹੀਂ ਹੋਦਾ ਕੋਈ ਕੁਝ ਨਹੀਂ ਕਿ ਕੋਈ ਸੀਰ ਨਹੀਂ ਹੋਦਾ ਇਹਦੇ ਬਾਰੇ ਆ ਨਹੀਂ ਤੈਨੂੰ ਜੇ ਉਹ ਲਈ ਚਾਹੁੰਦੀ ਆ ਆਪਾਂ ਵੀ ਸਾਰਾ